ਫਸਟ ਐਂਡ ਲਾਸਟ ਐਮ ਐਲ اے ਆਫ ਪੰਜਾਬ ਜਿਹਨੇ 1 ਆ ਕੁਝ ਕੀਤੇ ਹੋਏ ਦਾ ਮਾਦੇ ਦਾ ਇਹ ਨਾਬਾਤ ਉਸਨੇ ਬਿਲੋਂਗ ਕਰਦੇ ਨੇ ਇਹਨਾਂ ਦੇ ਕੇ ਕੇਨੀ ਕੀ ਜ਼ਰੂਰਤ ਦੀ ਜ਼ਰੂਰਤ ਤੇ ਦੋ ਸਭ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਆਊਗੀ ਕਿਹੜੀ ਪਾਰਟੀ ਤੁਹਾਡਾ ਕੰਮ ਕਰ ਸਕਦੀ ਕੋਈ ਨਹੀਂ ਕਰਦੀ ਜੀ ਜਿਹੜੀ ਆਉਂਦੀ ਹੈ ਵੋਟਾਂ ਲੈ ਕੇ ਤੇ ਪੁੱਛਦਾ ਨਹੀਂ ਫਿਰ ਜੀ ਇਹ ਜਾਵੇ ਤੇ ਸੁਧਾਰ ਬਿਲਕੁਲ ਜੀ ਅਸੀਂ ਪੂਰੀ ਸਪੋਰਟ ਕਰਾਂਗੇ ਜੀ ਕੋਈ ਕਿਉਂ ਮੈਂ ਤਾਂ ਇਹਨਾਂ ਦੇ ਲੋਜੀ ਜਿਹੜਾ ਉੱਤੇ 90 ਦਾ ਗਾਜਮਾ ਤੇ ਉੱਥੇ ਦੀ ਵਸ ਜੀ ਥੈਂਕ ਯੂ ਥੈਂਕ ਯੂ ਜੀ ਕਈ ਲੋਕ ਕਹਿੰਦੇ ਕਿ ਜਿਹੜਾ ਨਾ ਇਹ ਕਹਿੰਦਾ ਆਉਂਦਾ ਕਿ ਕਿਸੇ ਨੂੰ ਵੀ ਨਾ ਪੁੱਛਣਾ ਹਰ ਸੇਵਾ ਕਾਇਮ ਨਹੀਂ ਰਹੀ ਨਾ ਸਵੇਰੇ ਆ ਰਹੇ ਨੇ ਆ 7 ਸਾਲ ਹੋ ਗਏ ਠੀਕ ਘਰ ਜਾਣਾ ਕਰ ਨਹੀਂ ਬਿਲਦਾ ਬੈਠੇ ਮੈਗੇ ਬੰਦਾ ਤਾਂ ਸਾਡਾ ਇੱਥੇ ਤੁਸੀਂ ਦਫ਼ਤਰ ਚ ਅਸੀਂ ਹੁਣ ਚੰਡੀਗੜ੍ਹ ਲਈ ਤੁਹਾਡੇ ਕੋਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਹਾਂ ਤੁਹਾਡਾ ਆਪਣਾ ਸਰਿੰਦਰ ਸਿੰਘ ਜਿਸ ਤਰ੍ਹਾਂ ਕਿ ਚੋਣ ਦੰਗਲ ਚੋਣਾ ਦਾ ਮਾਹੌਲ ਪੱਕਿਆ ਹੋਇਆ ਹਰ ਇੱਕ ਪਾਰਟੀ ਆਮ ਆਦਮੀ ਪਾਰਟੀ ਲਗਾ ਲੋ ਅਕਾਲੀ ਦਲ ਕਾਂਗਰਸ ਜਿਸ ਤਰ੍ਹਾਂ ਕਿ ਤੌਰ ਤੇ ਪਟਿਆਲਾ ਦਿਹਾਤੀ ਤੋਂ ਜਸਦੀਪ ਸਿੰਘ ਨਿੱਕੂ ਜੀ ਅ ਡੋਰ ਟੂ ਡੋਰ ਕੰਪੇਨ ਹੋ ਰਹੀ ਹੈ ਤੇ ਉਸ ਦਰਬ ਦੇ ਵਿੱਚ ਬੀਬਾ ਉਹਨਾਂ ਦੇ ਸਿਸਟਰ ਜਸਵੀਰ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਈ ਧੰਨਵਾਦ ਤੁਹਾਡਾ ਪੰਜਾਬ अच्छा चल रहा है जी जिथे assi ja rahe haa log sanu puch rahe ne judge kehne assi azad ummeedwaran saadi gal bahar ने ne gal sunan vaste aande ne te changa chal rahe ne kis tarah kis tarah da tonu apna ki ki keh rahe ne bi saadi ki mangaan ne काफी ਕੰਪਲੇਨਾਂ ने ਜਿਵੇਂ ਸੀਵਰੇਜ ਦੀ हैगी है ਰੋਡਾਂ ਦੀ ਹੈਗੀ ਹੈ ਇਹ ਸਾਰੇ ਹੈਗੀਆਂ ਨੇ ਪਰ ਮੇਰਾ ਖਿਆਲ ਸਭ ਤੋਂ ਜ਼ਿਆਦਾ ਸਾਡਾ ਪ੍ਰੋਬਲਮ ਜੋ ਹੈਗਾ ਇੱਕ है ਬੇਰੋਜ਼ਗਾਰ ਰੋਜ਼ਗਾਰ ਹੈਗਾ ਆਪਣੇ ਕੋਲ ਕੋਈ ਜੌਬ ਨਹੀਂ ਹੈਗੇ ਸਾਰੇ ਜਿੰਨੇ ਵੀ ਅਸੀਂ ਲੇਡੀਜ਼ ਨੂੰ ਮਿਲੇ ਆ ਉਹ ਸਾਰਿਆਂ ਨੇ ਇਹੀ ਕਿਹਾ ਹੈ ਕਿ ਸਾਡੇ ਬੱਚੇ ਘਰੇ ਬੈਠੇ ਨੇ ਜੀ ਕਿਸੇ ਕੋਲ ਨੌਕਰੀਆਂ ਨਹੀਂ ਹੈਗੀਆਂ ਕੁਝ ਨਹੀਂ ਹੈਗਾ ਦੂਜਾ ਹੈਗਾ ਹੈਲਥ ਕੇਅਰ ਜੀ ਤੇ ਪਟਿਆਲੇ ਦਿਹਾਤੀ ਚ ਆਪਣੇ ਕੋਲੇ ਕੋਈ ਹਸਪੀਟਲ ਵੀ ਹੈ ਨਹੀਂ दो do do ghante baithna penda emergency hundi hai ta ta koi attend bhi nahi karda te kafi kuch problems hai giya assi saadi koshish hai sanu mauka milya ta assi kuch na sudhar liya sagi patiala di hati vich tuhanu lagda nahi jo jis tarah ajj der raat di khabar hai jo ਮੈਂ ਕਮੈਂਟ ਨਹੀਂ ਕਰੂੰਗੀ जी ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਅ ਜੀ ਹਾਂ ਜੀ ਸਿਆਸਤ ਹੈ ਜੀ ਇਲੈਕਸ਼ਨ ਚ ਜੋ ਕੁਝ ਹੁੰਦਾ ਹੁੰਦਾ ਰਹਿੰਦਾ ਹੈ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਤੋਂ ਪਹਿਲਾਂ ਜੀ ਜੀ ਲੋਕ ਨਿਕਲਦੇ ਨੇ ਅੰਦਰ ਜਾਂਦੇ ਨੇ ਬਹੁਤ ਕੁਝ ਹੁੰਦਾ ਜੀ ਤੇ ਯਾਦ ਉਮੀਦ ਆਇਆਗੇ ਤੇ ਮੈਂ ਤਾਂ ਕਿੰਨਾ ਦੇ ਕਲੋਜ਼ ਹਾਂ ਉੱਤੇ 90 ਦੀ ਹੈਗਾ ਇਹਨਾਂ ਨਾਲ ਹੀ ਕੋਠੇ ਸਾਡੇ ਅਸੀਂ ਰਿਹਾਸ਼ਤੀ ਸੀ ਉੱਤੇ ਹੁਣ ਆ ਜੀ ਅਸੀਂ ਸ਼ਿਫਟ ਕੀਤਾ ਜੀ ਤੇ ਇਹ ਵੀ 90 ਦੀ ਹੈਗੀ ਸਾਡੇ ਨਾਲ ਜਿਹੜੇ ਜੀ ਦੀ ਤਾਂ ਹੈਗੀ ਜੀ ਤੇ ਅਸੀਂ ਪੂਰੀ ਫੁੱਲ ਸਪੋਰਟ ਕਰਾਂਗੇ ਤੇ ਆਯਾਦ ਉਮੀਦ ਆਣ ਤੇ ਸਾਡੇ ਕੰਮ ਕਰ ਬਾਕੀ ਬੋਰਡ ਦਾ ਅਧਿਕਾਰ ਹੈ ਤੇ ਹੁਣ ਦੱਸਿਆ ਨਹੀਂ ਜਾਂਦਾ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਸਰ ਜੋ ਮਤਲਬ ਗ੍ਰਾਸਟੀ ਪਾਰਟੀ ਜਾਂ ਕਾਂਗਰਸ ਲਗਾ ਲੋ ਜਾਂ ਮਤਲਬ ਕਾਲੀ ਆਮ ਆਦਮੀ ਪਾਰਟੀ ਲਾ ਲੋ ਜਾਂ ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਖੜੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਵਿਕਾਸ ਉਹ ਗ੍ਰਾਸਟੀ ਪਾਰਟੀਆਂ ਤੋਂ ਜ਼ਿਆਦਾ ਕਰ ਪਾਣਗੇ ਜਾਂ ਕਿਸ ਤਰ੍ਹਾਂ ਗੱਲ ਇਹ ਹੈ ਜਿਹੜਾ ਪਿਛੋਕੜ ਦੇਖਿਆ ਜਾਵੇ ਨਿੱਕੂ ਜੀ ਦਾ ਉਸ ਤਰ੍ਹਾਂ ਦੇਖ ਕੇ ਬਹੁਤ ਵਧੀਆ ਫੈਮਿਲੀ ਹੈ ਲੱਗਦਾ ਇਹਨਾਂ ਦੇ ਬਜ਼ੁਰਗਾਂ ਦੇ ਕਾਰਨ ਵੀ ਜਿਵੇਂ ਉਹ ਪੂਰੇ ਬਿਸਰਦੇ ਸੀ ਉਸ ਤਰ੍ਹਾਂ ਇਹ ਵੀ ਜੀ ਮੈਨੂੰ ਉਮੀਦ ਆ ਵੀ ਇਦਾਂ ਹੀ ਚੱਲਣਗੇ ਇਹ ਠੀਕ ਹੈ ਕੋਈ ਗੱਲ ਧੰਨਵਾਦ ਧੰਨਵਾਦ ਥੈਂਕ ਯੂ ਸਰ ਤੁਹਾਨੂੰ ਕਿਸ ਤਰ੍ਹਾਂ ਦਾ ਹਿਜਾਲ ਜੋ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਬਹੁਤ ਵਧੀਆ ਮਿਲ ਰਿਹਾ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਚਾਹੇ ਉਹ ਕਾਂਗਰਸ ਆ ਜਾਂ ਅਕਾਲੀ ਆ ਤੇ ਚਾਹੇ ਆਪ ਆ ਜੀ ਤੇ ਹੁਣ ਤਾਂ ਸਮਾਂ ਆਇਆ ਹੈ ਵੀ ਲੋਕਾਂ ਨੂੰ کردار دیکھ کے ووٹ پانی چاہیے جی وہ چاہے کسی بھی پارٹی دا ہوے اچھے برے لوگ سارے پاسے ہوندے ہیں جی جی لیکن اچھے لوکاں نوں ਤਾ ਬੋਟ ਪਾਓ ਤਾਂ ਹਿੰਦੁਸਤਾਨ ਜਾਂ ਪੰਜਾਬ ਸਾਡੇ ਵਧੀਆ ਹੋਊਗਾ ਮਾਹੌਲ ਜੀ ਜੀ ਜੇ ਉਹੀ ਰਵਾਇਤੀ ਲੋਕਾਂ ਨਾਲ ਰਵਾਇਤੀ ਪਾਰਟੀਆਂ ਨਾਲ ਜੁੜੇ ਰਹੇ ਤਾਂ ਪਟਿਆਲਾ ਤੋਂ ਜਸਦੀਪ ਸਿੰਘ ਨਿੱਕੂ ਜੀ ਜਿਵੇਂ ਬਹੁਤ ਜੋ ਲੋਕ ਇਸ ਪਰਿਵਾਰ ਨੂੰ ਜਾਣਦੇ ਹਨ ਦੇ ਨੂੰ ਜਾਣਦੇ ਹਨ ਉਹ ਬੜਾ ਉਤਸ਼ਾਹ ਦਿਖਾ ਰਹੇ ਮਿਲ ਰਹੇ ਸਾਨੂੰ ਖੁਦ ਆਪ ਆ ਕੇ ਕੰਸਲਟ ਕਰ ਰਹੇ ਲੋਕ ਸੋ ਹੁਣ ਤਾਂ ਕਰਦਾਰ ਦੇਖਣੇ ਪੈਣਗੇ ਹੁਣ ਪਾਰਟੀਆਂ ਨਹੀਂ ਬਿਲਕੁਲ ਠੀਕ ਹੈ ਧੰਨਵਾਦ ਸਰ ਕਾਨੂੰ ਕੀ ਲੱਗਦਾ ਜੀ ਜੋ ਬਰਾਸਤੀ ਪਾਰਟੀਆਂ ਨੇ ਜਾਂ ਕਾਂਗਰਸ ਹੋ ਗਈ ਇਕਾਲੀ ਹੋ ਗਈ ਜਾਂ ਆਮ ਆਦਮੀ ਪਾਰਟੀ ਹੋ ਗਈ ਇਹਨਾਂ ਤੋਂ ਹਟ ਕੇ ਦਿਹਾਤੀ ਪਟਿਆਲਾ ਦਿਹਾਤੀ ਤੋਂ ਜਸਦੀਪ ਸਿੰਘ ਨਿੱਕੂ ਜੀ ਖੜੇ ਹੋਏ ਨੇ ਕੀ ਕਹੋਗੇ ਇਹਨਾਂ ਬਾਰੇ ਜੀ ਇਹਨਾਂ ਬਾਰੇ ਜੀ ਬਹੁਤ ਵਧੀਆ ਬੰਦੇ ਨੇ ਜੀ ਸਰ ਕੁਦਰਸ਼ਨ ਸਿੰਘ ਬਹੁਤ ਵਧੀਆ ਬੰਦੇ ਨੇ ਬਹੁਤ ਇਮਾਨਦਰ ਹਨ ਜੀ ਨਾਬੇ ਤੋਂ ਬਹੁਤ ਕੁਝ ਕੀਤਾ ਹੈ ਨਾਬੇ ਸਾਡੇ ਮੈਂ ਗਵਰਨਮੈਂਟ ਅਪਲਾਈਟ ਹਾਂ ਮੇਰੇ ਬਹੁਤ ਕੰਮ ਕੀਤੇ ਨੇ ਇੱਥੋਂ ਤੱਕ ਨਾਬੇ ਦੇ ਕਈ ਬੰਦਿਆਂ ਨੇ ਐਸੇ-ਐਸੇ ਕੰਮ ਕੀਤੇ ਨੇ ਜਿਹੜੇ ਨਹੀਂ ਹੋ ਸਕਦੇ ਬਹੁਤ ਵਧੀਆ ਇੰਟਰਵਿਊ ਹਾਂ ਵਿਕਾਸ ਨੂੰ ਲੈ ਕੇ ਤੁਹਾਡੀਆਂ ਕਿਸ ਤਰ੍ਹਾਂ ਦੇ ਲੱਗਦਾ ਵੀ ਵਿਕਾਸ ਕੀ ਕੀ ਵਿਕਾਸ ਹੋਣਾ ਚਾਹੀਦਾ ਵਿਕਾਸਤਾ ਜੀ ਇੱਥੇ ਬੁਰਾ ਹਾਲ ਠੜਕਾ ਬੁਰਾ ਵਾਲਾ ਸੀ ਬੜਾ ਬੁਰਾ ਹਾਲ ਜੀ ਕੋਈ ਕਿਹਦੇ ਸੁਣਦਾ ਨਹੀਂ ਪੰਜਾਬ ਚੋਂ ਪਤਾ ਜੋ ਹਾਲ